ਸਸਤੀ ਗੱਲ ਜੀ ਸਾਰਿਆਂ ਨੂੰ ਮੈਂ ਮਹਿਤਾਬ ਸਿੰਘ ਖਹਿਰਾ ਅੱਜ ਬੜੀ ਧੀਰਵਾਦ ਮੈਂ ਇੱਕ ਖੁਸ਼ਖਬਰੀ ਦੇਣ ਲੱਗਿਆ ਆਪਣੇ ਮੂੰਹੋਂ ਮੈਨੂੰ ਕਹਿ ਕੇ ਵੀ ਅੱਛਾ ਲੱਗਦਾ ਹੈ ਅੱਜ ਪਰਮਾਤਮਾ ਦੀ ਦੇਣ ਨਾਲ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਜੋੜੀ ਟਿਕਟ ਹੈ ਪਲਤ ਹਲਕੇ ਤੋਂ ਮਿਲ ਚੁੱਕੀ ਹੈ ਮੈਂ ਧੰਨਵਾਦ ਕਰਦਾ ਕਾਂਗਰਸ ਲੀਡਰਸ਼ਿਪ ਦਾ ਕਾਂਗਰਸ ਪ੍ਰੈਜ਼ੀਡੈਂਟ ਦਾ ਰਾਹੁਲ ਗਾਂਧੀ ਜੀ ਦਾ ਸਾਰਿਆਂ ਦਾ जिन्होंने मेरे फादर पे भरोसा जताया आज मैं समझदा है कि सच दी जित हुई है क्योंकि पिछले दो महीने तो तुसी सारे जानदे हो बड़े झूठे इल्जाम लगाए जा रहे सी मेरे फादर सरदार सुखपाल सिंह खैरा तो उनों पे बड़े-बड़े-बड़े ड्रग दे एलिगेशनस लाके उनों नु उनों दी जो रेपुटेशन है उनों नु डिफैम करण कोशिश कीता गया मैं धन्यवाद कांग्रेस पार्टी दा इस कर के कि इस मौके समय दे सच नु ਤੇ ਅੱਜ ਸੱਚ ਦੇ ਨਾਲ ਉਹ ਖੜੇ ਹੋ ਕੇ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖੇਰਾ ਦੇ ਨਾਲ ਖੜੇ ਨੇ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਪੁਲੱਥ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਪਿਛਲੇ 2 ਮਹੀਨਿਆਂ ਵਿੱਚ ਮੇਰਾ ਸਾਥ ਦਿੱਤਾ ਕਿਉਂਕਿ ਜਿੱਦਾਂ ਮੈਂ ਕਿਹਾ ਇੱਕ ਬੜਾ ਔਖਾ ਸਮਾਂ ਔਖਾ ਦੌਰ ਦੇਖਿਆ ਔਖੇ ਦੌਰ ਵਿੱਚ ਵੀ ਪੁਲੱਥ ਹਲਕੇ ਦੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਵੇਂ ਉਹ ਵੱਡੇ ਬਜ਼ੁਰਗ ਹੋਣ ਮੇਰੇ ਹਮ ਮੇਰੀ ਉਮਰ ਦੇ ਨੌਜਵਾਨ ਹੋਣ ਵੱਡੇ ਛੋਟੇ ਹੋਣ ਬੀਬੀਆਂ ਭੈਣਾ ਹੋਣ जब मैं ਪਿੰਡ पिंड़ गया ਉਹਨਾਂ ਨੇ ਮੈਨੂੰ ਇਹ दवाया कि ਕਿ सच दे ਦੇ ਨਾਲ ਖੜੇ ਹੋਣਗੇ ਸੋ ਮੈਂ ਇਸ ਤੋਂ ਇਲਾਵਾ ਧੰਨਵਾਦ ਕਰਦਾ ਪੰਜਾਬ 'ਚ ਬੈਠੇ ਸਾਰੇ ਉਹਨਾਂ ਲੋਕਾਂ ਦਾ ਜਿਨੇ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਮੈਨੂੰ ਅ ਅਹਿਸਾਸ ਦਿਵਾਇਆ ਕਿ ਪੰਜਾਬ ਦੇ ਲੋਕ ਔਰ ਗਰਾਊਂਡ ਲੈਵਲ ਤੇ ਔਰ ਪੰਜਾਬ ਤੋਂ ਬਾਹਰ ਵੀ ਉਹ ਮੇਰੇ ਨਾਲ ਖੜੇ ਨੇ ਔਰ ਸੱਚ ਦੇ ਨਾਲ ਖੜੇ ਨੇ ਮੈਂ ਤੁਹਾਡੇ फादर और ਗ੍ਰੈਂਡਫਾਦਰ ਬਾਰੇ ਗੱਲ ਕਰਨਾ ਚਾਹੁੰਦਾ ਹਾਂ इस साल ਤੁਸੀਂ सारे ਜਾਣਦੇ ਹੋ ਇਸ ਮੇਰੇ ਪਰਿਵਾਰ ਦਾ ਪੁਲਤ ਹਲਕੇ ਵਿੱਚ 50 ਸਾਲ ਦਾ ਇੱਕ ਸਫਰ ਜੋ ਹੈ ਉਹ ਪੂਰਾ ਹੁੰਦਾ ਮੇਰੇ ਫਾਦਰ ਜਾਂ ਮੇਰੇ ਗ੍ਰੈਂਡਫਾਦਰ ਨੇ ਕਦੀ ਸਿਆਸਤ ਵਿੱਚ ਆਪਣਾ ਕਾਰੋਬਾਰ ਨਹੀਂ ਲੈ ਕੇ ਆਏ ਤੁਸੀਂ ਸਾਰੇ ਜਾਣਦੇ ਹੋ ਹਾਲਾਂਕਿ ਸਾਡੇ ਤੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਈਡੀ ਨੇ ਕਿ ਜੀ ਫੋਰਨ ਫੰਡਿੰਗ ਔਰ ਇਹ ਔਰ ਮੈਂ ਇੱਕ ਉਹ ਅਜੇ ਚਲਾਨ ਚ ਨਹੀਂ ਆਂਦੇ ਵਾਪਸ ਆਨੇ ਮੇਰੇ ਫਾਦਰ ਤੇ ਅਸੀਂ ਆਪਣਾ ਸਿਆਸੀ ਜ਼ਿੰਦਗੀ ਵਿੱਚ ਮੇਰੇ ਫਾਦਰ ਨੇ ਔਰ ਮੇਰੇ ਗ੍ਰੈਂਡਫਾਦਰ ਨੇ ਕੋਈ ਆਪਣਾ ਵਪਾਰ ਨਹੀਂ ਕੀਤਾ ਕੋਈ ਨਿੱਜੇ ਫਾਇਦਿਆਂ ਵਾਸਤੇ ਇਸ ਸਿਆਸੀ ਜਿਹੜਾ ਜੋ ਸਿਸਟਮ ਹੈ ਉਹਦੇ ਵਿੱਚ ਨਹੀਂ ਅਸੀਂ ਐਂਟਰ ਕੀਤਾ ਮੈਂ ਧੰਨਵਾਦ ਕਰਦਾ ਇੱਕ ਵਾਰ ਫਿਰ ਹਰੇਕ ਉਸ ਇਨਸਾਨ ਦਾ ਜਿਨੇ ਇਸ ਮੇਰੇ ਔਖੇ ਘੜੇ ਘੜੀ ਦੇ ਵਿੱਚ आके मेरा साथ ਦਿੱਤਾ मेरे ਮੋਢੇ ਤੇ ਹੱਥ ਰੱਖਿਆ ਮੈਨੂੰ प्यार ਦਿੱਤਾ ਮੈਨੂੰ ਆਸ਼ੀਰਵਾਦ ਦਿੱਤਾ ਇਹ ਇਸ ਗੱਲ ਦਾ ਮੈਂ ਕਦੀ ਦੇਣ ਨਹੀਂ ਦੇ ਸਕਦਾ ਅੱਜ ਤੋਂ ਇਹ ਲੜਾਈ सच ਹੈ इनू होर ਇਹਨੂੰ ਹੋਰ ਵਿਧਾਨ है, ਲੋੜ ਹੈ ਅਸੀਂ पिंड ਪਿੰਡ ਪਿੰਡ ਜਾਵਾਂਗੇ ਘਰ ਘਰ ਜਾਵਾਂਗੇ ਤੇ ਸੱਚ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਜਿਟਾਵਾਂਗੇ ਤੇ ਤੁਹਾਡੇ ਸਾਰਿਆਂ ਦਾ ਮੈਨੂੰ ਸਾਥ ਦੇਣ ਦਾ ਔਰ ਮੈਨੂੰ ਭਰੋਸਾ ਦਿਵਾਉਣ ਦਾ ਵਾਹਿਗੁਰੂ ਜੀ ਕੀ ਫਤਿਹ